ਦਾ ਪਿੰਡ ਐਸਾ ਇਤਿਹਾਸ ਨੇ ਬੇਅਤੀ ਕੀਤੇ ਮਹਾਰਾਜ ਸਤਕਾਉਂ ਦੀਆਂ ਜਾਂਦੀਆਂ ਨੇ ਪਰ ਕੋਈ ਇਹੋ ਜਿਹਾ ਜੋਟ ਮੇਲਾ ਬਣਾਈ ਗਏ ਜਿਹਦੇ ਤੇ ਸਾਰੀ ਸੰਗਤ ਇਕੱਠੀ ਹੋਵੇ ਤੇ ਆਪਸ ਵਿੱਚ ਆਪਸ ਵਿੱਚ ਸਿੱਖਾਂ ਦੀ ਜਾਣ ਪਛਾਣ ਹੋਵੇ ਸਾਝ ਪਵੇ ਔਰ ਕੋਈ ਅੱਗੇ ਆਉਂਦਾ ਕੋਈ ਪਿੱਛੇ ਆਉਂਦਾ ਮਹਾਰਾਜ ਇੱਕ ਦਿਨ ਮੁਕਰਰ ਕਰ ਲਈਏ ਜਦੋਂ ਸਾਰੀਆਂ ਸੰਗਤਾਂ ਤੇ ਆਪਸ ਵਿੱਚ ਗਲਾਪ ਹੋਵੇ ਤੇ ਸਾਂਝ ਪਵੇ ਮਹਾਰਾਜ ਜੀ ਫਿਰ ਵਿਸਾਖੀ ਦਾ ਦਿਨ ਮਨਾਉਣਾ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਪਹਿਲਾ ਵਿਸਾਖੀ ਦਾ ਜੋੜ ਚੇਲਾ ਮਨਾਉਣਾ ਪ੍ਰਰੰਭ ਹੋਇਆ ਵਿਸਾਖੀ ਵਕਤ ਰੇਣੀ 84 ਪੌੜੀਆਂ ਵਾਲੀ ਸਾਹਿਬ ਦਾ ਉਦਘਾਟਨ ਮਹਾਰਾਜ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤਾ ਇਸੇ ਤਰ੍ਹਾਂ ਵਿਸਾਖੀ ਵਾਲਾ ਦਿਨ ਸੀ ਜਿਸ ਦਿਨ ਬੀਬੀ ਰਜਨੀ ਦਾ ਪਤੀ ਕੋੜੀ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕਰਕੇ ਬਿਲਕੁਲ Arogh ਸੀ ਵਸੀ ਵਾਲਾ ਦਿਨ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਰੂਪ ਹੋ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪ੍ਰਗਟ ਹੋਏ ਵਿਸਾਖੀ ਦਾ ਹੀ ਦਿਨ ਸੀ ਜਿਸ ਦਿਨ ਸਤਗੁਰੂ ਜੀ ਨੇ 1699 ਦੀ ਵਿਸਾਖੀ ਨੂੰ ਖਾਸੇ ਪੰਥ ਦੀ ਸਾਜਨਾ ਕੀਤੀ 1919 ਦੀ ਵਿਸਾਖੀ ਦਾ ਦਿਨ ਆਇਆ ਜੰਗਿਆ ਵਾਲੇ ਬਾਗ ਦੇ ਵਿੱਚ ਹਜ਼ਾਰਾਂ ਸ਼ਹੀਦیاں ਹੋਈਆਂ 1978 ਦੀ ਵਿਸਾਖੀ ਆਈ ਨਰਨਕਾਰੀਆਂ ਨੇ ਗੁਰੂ ਸਾਹਿਬ ਜੀ ਦੇ ਤੇਰਾ ਸਿੰਘ ਭਾਈ ਫੋਜਾ ਸਿੰਘ ਵਰਗੇ ਗੁਰਮਖਾਂ ਨੂੰ ਸ਼ਹੀਦ ਕੀਤਾ ਉਹਨਾਂ ਸ਼ਹੀਦਾਂ ਦਾ ਵੀ ਦਿਨ ਹੈ ਭਾਈ ਉਹਨਾਂ ਨੂੰ ਵੀ ਨਮਸਕਾਰ ਹੈ ਖਾਲਸਾ ਪੰਥ ਸਾਜਿਆ ਹੈ ਮਹਾਰਾਜ ਗੁਰੂ ਦੋ ਪੰਥ ਪਹਿਲਾਂ ਸੰਸਾਰ 'ਚ ਚੱਲਦੇ ਸਨ ਇੱਕ ਹਿੰਦੂਆਂ ਦਾ ਦੂਸਰਾ ਮੁਸਲਮਾਨਾਂ ਦਾ ਮਹਾਰਾਜ ਜੀ ਕਹਿੰਦੇ ਮੈਂ ਤੀਸਰਾ ਪੰਥ ਬਣਾਇਆ ਬਹੁਤ ਤੀਸਰਾ ਪੰਥ ਆ ਜਿਹਦੇ ਕਰਨਾ ਜਿਹਦੇ 'ਚ ਮੈਂ ਬਸਣਾ ਹੈ ਜਗ ਸਿੰਘ ਯੋਧੇ ਘਰੇ ਨੀਲ ਭੇਸਾ ਕਹਿੰਦੇ ਨੀਲੇ ਰੰਗ ਵਾਲੇ ਬਾਣਿਆਂ ਵਾਲੇ ਯੋਧੇ ਜਿਹੜੇ ਨਲਾੰਬਰੀ ਬਾਣੇ ਦੇ ਵਿੱਚ ਹੋ ਕੇ शास्त्र तरधारी स्वरूप ਨੂੰ ਕਾਰਨ ਕਰਕੇ ਯੋਧੇ ਬਣ ਕੇ ਸੰਸਾਰ 'ਚ ਪ੍ਰਗਟ ਹੋਣਗੇ पंथ ਤੀਸਰਾ ਪੰਥ ਮੈਂ ਸਾਜਿਆ। ਦਹੂ ਪੰਥ ਮੈਂ ਕਵਿੱਤਿਆ ਚਲਾਨੀ ਬਹੁਤ ਤੀਸਰਾ ਪੰਥ ਕੀਜਾ ਪ੍ਰਧਾਨੀ। ਦੋ ਪੰਥ ਪਹਿਨਾ ਚਲਦੇ ਸਨ। ਮਹਾਰਾਜ ਜੀ ਕਹਿੰਦੇ ਨਾਲ ਜੱਕਾਪੜ ਤੇ ਛਲ ਰੱਜੋ ਖਾਲਸਾ ਪੰਥ ਕਰਾਰਾ ਮਹਾ ਤੇਗ ਸੀ ਦੰਗੇ ਬਾਦ ਲੜਨ ਮਰਨ ਤੇ ਕਰੈ ਨਾ ਲਾਜ ਐਸਾ ਖਾਲਸਾ ਪੰਥ ਮਹਾਰਾਜ ਜੀ ਕਹਿੰਦੇ ਮੈਂ ਸਾਜਾਂਗਾ ਗਰੀਬਨਵਾਦ ਸਾਹਿਬ ਫਰਮਾਉਂਦੇ ਐ ਮੇਰਾ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਕਾਸ਼ ਹੀ ਪੰਥ ਸਾਜਣ ਵਾਸਤੇ ਹੋਇਆ ਆਕਾਲ ਪੁਰਖ ਤਾ ਕਹਿੰਦੇ ਆਕਾਰਪੁਰਖ ਜੀ ਦੇ ਬਚਨ ਸੁਣ ਕੇ ਕਨਗੀਧਰ ਜੀ ਕਹਿੰਦੇ ਮੈਂ ਬੇਨਤੀ ਕੀਤੀ ਮਹਾਰਾਜ ਪੰਥ ਤਾਂ ਚੱਲੇਗਾ ਜੇ ਤੁਸੀਂ ਸਹਿਯਾ ਹੱਥ ਜੋੜ ਕੇ ਬੇਨਤੀ ਕੀਤੀ ਸੀ ਸੁਨਵਾ ਕੇ। ਪੰਥ ਚੱਲੇ ਤਾਂ ਬਜਗਤ ਮੈਂ ਜਾਪਤਮ ਕਰੋ ਸਹਾਇ ਮਹਾਰਾਜ ਪੰਥ ਤਾਂ ਚੱਲੇਗਾ ਸੰਸਾਰ 'ਚ ਜੇ ਤੁਸੀਂ ਸਹਿਯਾ ਕਰੋਗੇ ਤੁਸੀਂ ਮਦਦ ਕਰੋਗੇ ਤੁਹਾਡੀ ਕਿਰਪਾ ਬਿਨਾ ਪੰਥ ਨਹੀਂ ਦੇ ਚੱਲਣਾ। ਅਕਾਲ ਪੁਰਖ ਜੀ ਨੇ ਕਿਹਾ ਮੈਂ ਤੁਹਾਡੇ ਵਿੱਚ ਵਰਤ ਕੇ ਪੰਥ ਦੀ ਸਹਾਜਨਾ ਕਰਾਂਗਾ। ਤੋਂ ਨਿਰੰਕਾਰ ਅਕਾਲ ਪੁਰਖ ਜੀ ਦੇ ਪੁੱਤਰ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਖਾਲਸਾ ਪੰਥ ਪੁੱਤਰ ਸਿੰਘ ਸਾਹਿਬ ਅਕਾਲ ਪੁਰਖ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਖਾਲਸਾ ਪੰਥ ਤੇ ਗੁਰੂ ਅਕਾਲ ਪੁਰਖ ਪੰਥ ਦਾ ਕੀ ਲੱਗਾ ਭਾਈ? ਅਕਾਲ ਪੁਰਖ ਪੰਥ ਦਾ ਦਾਦਾ ਹੋ ਗਿਆ ਨਾ ਤੇ ਜਿਸ ਪੰਥ ਦਾ ਦਾਦਾ ਅਕਾਲ ਪੁਰਖ ਹੈ ਜਿਸ पंथ ਦਾ ਪੈਦਾ गुरु ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਨ ਸਾਹਿਬ ਜੀ ਉਹ ਪੰਥ ਹਮੇਸ਼ਾ ਜੁਗਾ ਜੁਗਾ ਕਈ ਸੰਸਾਰ ਵਿੱਚ ਟੱਲ ਰਹੇਗਾ ਉਸ ਪੰਥ ਨੂੰ ਕੋਈ ਨਹੀਂ ਮਿਟਾ ਸਕਦਾ ਇਹ ਗੁਰੂ ਸਾਹਿਬ ਜੀ ਦਾ ਪੰਥ ਹੈ ਖਾਲਸਾ ਜੀ ਆ ਬਦਲੀਆਂ ਪੰਥ ਦੇ ਅੱਗੇ ਵੀ ਬੱਦਲੀਆਂ ਜੀਆਂ ਆ ਗਈਆਂ ਕਈ ਵੇਰੀਆਂ ਆਉਂ ਰਹੀਆਂ ਨੇ ਹੋ ਜਾਂਦਾ ਤੇ ਕਈ ਕਹਿੰਦੇ ਜੀ ਪੰਥ ਕਿਤੇ ਮੁੱਕੀ ਨਾ ਜਾਏ ਹਰ ਸਾਹਿਬ ਜੀ ਇਹ ਬੱਦਲੀਆਂ ਜੀਆਂ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 ਆ ਬਦਲੀਆਂ ਜੀ ਆਉਣ ਤੇ ਘਬਰਾਉਣਾ ਨਹੀਂ ਦੋ ਸਿੰਘ ਦਿਸਦੇ ਸੀ ਬਾਬਾ ਗਰਜਾ ਸਿੰਘ ਬੋਤਾ ਸਿੰਘ ਲੋਕ ਕਹਿੰਦੇ ਖਤਮ ਹੋ ਗਏ ਆ ਮੁੱਕ ਗਏ ਆ ਇਹ ਸਮਾਪਤ ਹੋ ਗਏ ਬਰੂਪੀਏ ਬੈਠੇ ਨੇ ਗੱਜ ਕੇ ਆਖਿਆ ਉਹਨਾਂ ਦੋਨਾਂ ਯੋਧਿਆਂ ਨੇ ਅੱਗੇ ਘੇਰ ਕੇ ਆਖਿਆ ਅਸੀਂ ਜਿਉਂਦੇ ਆਂ ਇਹ ਪੰਥ ਅਕਾਲ ਪੁਰਖ ਦੇ ਢਿੱਡ 'ਚ ਪੇਟ ਵਿੱਚ ਲਗੀਆਂ ਨੇ ਹੁਣ ਕਿਹਦੇ 'ਚ ਇੰਨੀ ਤਾਕਤ ਆ ਜਿਹੜਾ ਆਕਾਰਪੁਰਖ ਦਾ ਪੇਟ ਪਾੜ ਕੇ ਲਗੀਆਂ ਜਿਹੜਾ ਫੁੱਟੇ ਇਹ ਸਦਾ ਵੀ ਰਹਿਣ ਵਾਲਾ ਖਾਲਸਾ ਪੰਥ ਹੈ ਇਹ ਸਤ ਹੈ ਇਹ ਆਕਾਲ ਪੁਰਖ ਦਾ ਹੀ ਸਰੂਪ ਹੈ ਜਿਹੜਾ ਪੰਥ ਨੂੰ ਮਹਾਰਾਜ ਜੀ ਨੇ ਸ਼ਸਤਰ ਧਾਰੀ ਬਖਸ਼ਿਆ ਇਹ ਆਕਾਲ ਪੁਰਖ ਦਾ ਸਰੂਪ ਹੈ ਇਹ ਬਾਣਾ ਆਕਾਲ ਪੁਰਖ ਦਾ ਮਹਾਰਾਜ ਜੀ ਨੇ ਪੰਥ ਨੂੰ ਬਖਸ਼ਿਆ ਪੁਖਾਦ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਪੰਥ ਵਿੱਚ ਸਾਨੂੰ ਜਨਮ ਮਿਲਿਆ ਹੈ ਇਹ ਸਾਡੇ ਵੱਡੇ ਭਾਗ ਨੇ ਇਹਦੇ ਲਈ ਰੋਮ ਰੋਮ ਕਰਕੇ ਸਤਿਗੁਰਾਂ ਦਾ ਸ਼ੁਕਰ ਕਰਿਆ ਕਰੀ ਮਹਾਰਾਜ ਸ਼ੁਕਰ ਹੈ ਤੁਸੀਂ ਆਪਣੇ ਸਿੱਖਾਂ ਦੇ ਘਰੇ ਸਾਨੂੰ ਜਨਮ ਦਿੱਤਾ ਹੈ ਕਰਗੀਆਂ ਵਾਲੇ ਪਾਤਸ਼ਾਹ ਦੀ ਕਿਰਪਾ ਦੇ ਦਰਗੀタル ਜੀ ਨੂੰ ਕਿ ਜੀ ਸੁਣਿਆ ਇੱਥੇ ਸਰ ਬੜਾ ਵੱਡਾ ਮੇਲਾ ਲੱਗਦਾ ਵਿਸਾਖੀ ਤੇ ਆਪਾਂ ਚੱਲ ਕੇ ਉੱਥੇ ਨਾਲੇ ਮੇਲਾ ਵੇਖ ਆਈਏ ਨਾਲ ਮੀਟਿੰਗ ਤੁਸੀਂ ਕਹਿੰਦੇ ਹੋ ਨੂੰ ਨਾਲ ਲੈ ਕੇ ਕਿਉਂਕਿ ਮੰਡੀ ਦਾ ਰਾਜਾ ਸਤਪੁਰਾਂ ਦਾ ਸਰਦਾਲੂ ਸੀ ਪ੍ਰੇਮੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆਇਆ ਬੜੇ ਅਦਬ ਨਾਲ ਬੜੇ ਸਤਕਾਰ ਨਾਲ ਇਸ ਸਥਾਨ ਤੇ ਆਏ ਵਿਸਾਖੀ ਦਾ ਬੜਾ ਵੱਡਾ ਮੇਲਾ ਇੱਥੇ ਉਦੋਂ ਤੋਂ ਹੀ ਵਰਦਾ ਪ੍ਰਾਪਤਨ ਸਮੇਂ ਤੋਂ ਮਹਾਰਾਜ ਜੀ ਨੇ ਆਖਿਆ ਹੁਣ ਵਿਸਾਖੀ ਦਾ ਜੋੜ ਮੇਲਾ ਗੁਰੂ ਕਾ ਪੰਥ ਵੀ ਉਸੇ ਪਰੰਪਰਾ ਦੇ ਤਹਿਤ ਮਹਾਂਪੁਰਸ਼ ਗਿਆਨ ਅੰਨਗੜ੍ਹ ਸਾਹਿਬ ਵਾਲੇ ਮਹਾਤਮਾ ਮਹਾਂਪੁਰਸ਼ ਵੱਡੇ ਮਹਾਂਪੁਰਸ਼ ਵੀ ਉਹ ਇਹ ਜੋੜ ਮੇਲਾ ਮਨਾਉਂਦੇ ਰਹੇ ਪਟਿਆਲੇ ਤੋਂ ਵੀ ਸੰਗਤਾਂ ਆਉਂਦੀਆਂ ਇਲਾਕੇ ਦੀਆਂ ਸੰਗਤਾਂ ਆਉਂਦੀਆਂ ਨੇਹਰ ਚੌਂਕ ਤੋਂ ਭਾਈ ਮਨਪ੍ਰੀਤ ਸਿੰਘ ਹੋਣੀ ਬੜੇ ਯੋਧੇ ਸਿੰਘ ਇਸ ਸਥਾਨਾ ਦੀਆਂ ਸੇਵਾਵਾਂ ਨਿਭਾਉਂਦੇ ਐ ਬੜੀ ਭਾਵਨਾ ਨਾਲ ਸੇਵਾ ਕਰਦੇ ਆ ਸਾਧੂਪੁਰਾਂ ਦੇ ਇਸ ਖਾਨਾ ਦੀ ਇਹ ਸਾਰੇ ਸਿੰਘ ਬੜੇ ਯੋਗ ਪ੍ਰਾਲੇ ਕਰਕੇ ਹਰ ਮਹਾਰਨ ਹਰ ਸਾਲ ਇਹ ਜੋੜ ਸਾਰੇ ਵਧਾਈ ਦੇ ਪਾਤਰ ਹਨ ਔਰ ਗੁਰੂ ਸਾਹਿਬ ਕਿਰਪਾ ਕਰੇ ਇਸੇ ਤਰ੍ਹਾਂ ਹੀ ਇਹ ਦੀਵਾਨ ਸਜਦੇ ਰਹਿਣ ਜੁਗਾ ਜੁਗਾ ਤੱਕ ਜਨਮ ਜਦੋਂ ਤੱਕ ਪੰਥ ਰਹੇਗਾ ਉਦੋਂ ਤੱਕ ਪੰਥ ਦੇ ਜੋੜ ਮੇਲੇ ਵੀ ਸਜਦੇ ਰਹਿਣਗੇ ਔਰ ਇਹ जोड ਜੋੜ ਮੇਲਿਆਂ ਚ ਸੰਗਤਾਂ ਇਸੇ ਤਰ੍ਹਾਂ ਜੁੜਦੀਆਂ ਰਹਿਣਗੀਆਂ ਜਿੱਥੇ ਆ ਕੇ ਗੁਰੂ ਸਾਹਿਬ ਦੀ ਕਾਸ਼ਿਸ਼ਾ ਮਿਲਦੀਆਂ ਭਾਈ ਸਾਹਿਬ ਭਾਈ ਅਨੰਦ ਨਾਲ ਸਾਹਿਬ ਕਹਿੰਦੇ اے ਕਲਗੀਆਂ ਵਾਲੇ ਪਾਤਸ਼ਾਹ ਮੈਂ ਜਦੋਂ ਤੇਰਾ ਪੰਥ ਵੇਖਦਾ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇਰੇ ਪੰਥ ਬਾਹਰ ਜਾ ਕੇ ਮੈਂ ਉਹਨਾਂ ਨੂੰ ਬਾਦਸ਼ਾਹੀਆਂ ਵੰਡਦੇ ਆਖਿਆ ਕਲਗੀਆਂ ਵਾਲੇ ਪਾਤਸ਼ਾਹ ਤੇਰੇ ਪੰਥ ਦੇ ਦਰ गुरु ਗালਗੀ ਧਰ ਨੇ ਆਪਣੇ ਪੰਥ ਨਾਲ ਕੀਤਾ ਖਾਲਸਾ ਜਿਸ ਦੁਨੀਆ ਦੇ ਕਿਸੇ ਰਹਿਬਰ ਨੇ ਕਿਸੇ ਪੀਰ ਨੇ ਕਿਸੇ ਔਲੀਏ ਨੇ ਕਿਸੇ ਅਵਤਾਰ ਨੇ ਕਿਸੇ ਪ੍ਰਗੰਬਰ ਨੇ ਆਪਣੇ ਚੇਲਿਆਂ ਨਾਲ ਨਹੀਂ ਕੀਤਾ ਜਿੰਨਾ ਪਿਆਰ ਮਹਾਰਾਜ ਇਨ ਪੁੱਤਰਨ ਕੇ ਸੀਸ ਮਰ ਬਾਰ ਦੀਏ ਸੁਖ ਚਾਰ ਮਹਾਰਾਜ ਜੀ ਦਾ ਪ੍ਰੇਮ ਹੈ ਆਪਣੇ ਪੰਥ ਨਾਲ ਘਾਲ ਸੇ ਪੰਥ ਵਿੱਚ ਸਤਿਗੁਰੂ ਜੀ ਕਹਿੰਦੇ ਮੈਂ ਵਸਦਾ ਇਹ ਪੰਥ ਦੀ ਕਿਰਪਾ ਨਾਲ ਮੈਂ ਸਜਿਆ ਏਡੀ ਨਿਮਰਤਾ ਪੰਥ ਨਾਲ ਇਤਨਾ ਪਿਆਰ ਕਹਿੰਦੇ ਮੈਂ नहीं ਪੰਥ ਦੀ ਕਿਰਪਾ ਨਾਲ ਸਜਿਆ ਨਹੀਂ ਤਾਂ ਮੇਰੇ ਵਰਗੇ ਕਰੋੜਾਂ ਮੇਰੇ ਵਰਗੇ ਕਰੋੜਾਂ ਬਾਦਸ਼ਾਹ ਜੀ ਅੱਜ ਕੱਲ ਅਸੀਂ ਕਹਿ ਕਹਿੰਦੇ ਜਦੋਂ ਪੰਜਾ ਸਿੰਘਾ ਮਹਾਰਾਜ ਜੀ ਦੇ ਕੋਲੋਂ ਖੰਡੇ ਦੀ ਬੋਲ ਛਕੀ ਉਹਦੋਂ ਇੱਕ ਵਚਨ ਸੁਣਾਉਂਦੇ ਐ ਅਕਸਰ ਕਹਿ ਦਿੰਦੇ ਐ ਕਿ ਪੰਜਾ ਨੇ ਅੱਗੋਂ ਝਟ ਹੱਥ ਜੋੜ ਕੇ ਜਦੋਂ ਮਹਾਰਾਜ ਨੇ ਕਿਹਾ ਨਾ ਵੀ ਅੰਮ੍ਰਿਤ ਛਕਣਾ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਅਸੀਂ ਸਿਰ ਦਿੱਤਾ ਤੁਸੀਂ ਕੀ ਦਿਓਗੇ ਇਹ ਵਚਨ ਕਹਿੰਦੇ ਐ ਨਾ ਕਥਾ ਵਿੱਚ ਕਦੇ ਕਿਸੇ ਸਿੱਖ ਤੇ ਲਈ ਜੁਰਤ ਹੋ ਸਕਦੀ ਐ ਕਿ ਆਪਣੇ ਗੁਰੂ ਨੂੰ ਆਖੇ ਤੁਸੀਂ ਕੀ ਦਿਓਗੇ ਸਾਨੂੰ ਉਹ ਗੁਰੂ ਨੇ ਰੱਖਿਆ ਕੀ ਸੀ ਉਹਨਾਂ ਦੇ ਕੋਲੋਂ ਉਹਨਾਂ ਤਾਂ ਸਭ ਕੁਝ ਪਹਿਲਾਂ ਹੀ ਆਪਣਾ ਆਪ ਉਹਨਾਂ ਅੱਗੇ ਭੇਟ ਕਰ ਦਿੱਤਾ ਸੀ ਹਲੇ ਸਿੱਖਾਂ ਨੂੰ ਕਹਿਣਾ ਪੈਣਾ ਸੀ ਵੀ ਤੁਸੀਂ ਕੀ ਦਿਓਗੇ ਕਿਸੇ ਸਿੱਖ ਦੇ ਨਹੀਂ ਮਤ ਆਵੀ ਆਪਣੇ ਗੁਰੂ ਨੂੰ ਕਹੇ ਕਿ ਤੂੰ ਵੀ ਤੁਸੀਂ ਵੀ ਸਿਰ ਦਿਓ ਜੀ ਅਸੀਂ ਵੀ ਸਿਰ ਦਿੱਤੇ ਨਹੀਂ ਭਾਈ ਇਹ ਕੱਚੇ ਪੱਲੇ ਬਚਨ ਹੈ ਸੇਖ ਆਪਣੇ ਗੁਰੂ ਦੇ ਆ ਕੇ ਉਹ ਗ੍ਰਾਮਾ ਮਨ ਦੇ ਧਨ ਦੇ ਸਭ ਹੀ ਨਹੀਂ ਕੋ ਮੇਰੇ ਘਰ ਵਿੱਚ ਜੋ ਵੀ ਹੈ ਤਨ ਤਨ ਜੋ ਕੁਝ ਵੀ ਹੈ ਸਭ ਕੁਝ ਇਹਨਾਂ ਦਾ ਤੇ ਚਮਕੌਰ ਨੂੰ ਤਿਲਕ ਦੇ ਕੇ ਉਹਨਾਂ ਦੀ ਕਰਮਾ ਕਰਕੇ ਸਭ ਕੁਝ ਪੰਥ ਦੇ ਚਰਨਾਂ ਵਿੱਚ ਅਰਪਣ ਕਰ ਦਿੰਦਾ ਹੈ ਇਹ ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਵਾਲਾ ਪੰਥ ਹੈ ਮਹਾਰਾਜ ਜੀ ਦਾ ਖਾਲਸਾ ਪੰਥ ਹੈ ਇਹ ਤੀਸਰਾ ਪੰਥ ਹੈ ਇਹ ਦੁਨੀਆਂ सारे पंथा ਪੰਥਾਂ 'ਚੋਂ ਨਿਰਾਲਾ ਪੰਥ ਹੈ ਇਸ ਪੰਥ ਵਰਗਾ ਦੁਨੀਆਂ 'ਚ ਕੋਈ ਪੰਥ ਨਹੀਂ ਇਹ ਗੱਲ ਆਪਣੇ ਦਿਲ ਦੇ ਚ ਧਾਰਨ ਕਰਨਾ ਆ ਸਮਾਨ ਵੇਸ ਵਿੱਚ ਕਈ ਗੱਲਾਂ ਆਪਸ ਵਿੱਚ ਅਕਸਰ ਕਦੇ ਮਿਲ ਜਾਂਦੀਆਂ ਹਨ ਸੁਭਾਵਿਕ ਮਿਲਦੀਆਂ ਹਨ ਅਸੀਂ ਵੀ ਕਣਕ ਦੀ ਰੋਟੀ ਖਾਈਏ ਤੇ ਦੂਜਾ ਵੀ ਖਾਂਦਾ ਇਹਦਾ ਮਤਲਬ ਇਹ ਨਹੀਂ ਨਿਰਾਲੇ ਪੰਥ ਸੁੱਤੇ ਸਿੱਧ ਪੰਥ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਉਤਪਨ ਹੋਈਆਂ ਹਨ ਐਸਾ ਖਾਲਸਾ ਪੰਥ ਜਿਸ ਦਾ ਸਾਜਨਾ ਦਿਵਸ ਗੁਰੂ ਪਾਤਸ਼ਾਹ ਦਾ ਸ਼ੁਕਰ ਹੈ ਬੜੇ ਬੜੇ ਮਹਾਪੁਰਸ਼ ਹਾਜ਼ਰ ਹੋ ਰਹੇ ਐ ਸ਼੍ਰੋਮਣੀ ਪੰਥ ਕਾਲੀ ਬੁੱਢੇ ਦਾਲ ਦੇ ਹਜ਼ੂਰੀ ਰੱਖ ਕੇ ਬਾਬਾ ਗੜਗੱਜ ਸਿੰਘ ਜੀ ਹਾਜ਼ਰੀਆਂ ਭਰ ਰਹੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਜ਼ਰ ਤਾਨ ਗੁਰੂ ਰਾਮਦਾਸ ਸੋਢੇ ਸੁਲਤਾਨ ਪਾਤਸ਼ਾਹ ਦੇ ਪਾਵਨ ਨਗਰਾਂ ਤੋਂ ਸਤਿਗੁਰਾਂ ਦੇ ਚਰਨਾਂ 'ਚ ਗੁਰਮੁਖ ਪਿਆਰੇ ਗਿਆਨੀ ਹਰਮਿੰਦਰ ਸਿੰਘ ਜੀ ਹਾਜ਼ਰੀਆਂ ਭਰ ਰਹੇ ਗੁਰਮਖ ਰੂਹਾਂ ਹਾਜ਼ਰੀਆਂ ਭਰ ਰਹੀਆਂ ਨੇ ਇਦਰ ਫੋਟੋ ਖਿੱਚੀ ਉਧਰ ਫੋਟੋ ਖਿੱਚੀ ਤੇ ਆਪਣੀ ਟੈਕਨੀਕ ਬਣਾ ਕੇ ਚਲੇ ਜਾਈਏ ਭਾਈ ਗੁਰੂ ਸਾਹਿਬ ਦੇ ਦਰਬਾਰ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਸਮਾਂ ਸਤ ਬਣਾਈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਆਓ ਵਿਸਾਖ ਦੇ ਮਹੀਨੇ ਦੁਆਰਾ ਜੋ ਪਾਵਨ ਉਥੋਂ ਦੇ ਕਥਾਕਾਰ ਆਏ ਵੈਸੇ ਦਾ ਉਹ ਕਥਾ ਕਰਦੇ ਤੇ ਚੰਗਾ ਸੀ ਕਿ ਮਹਾਰਾਜ ਸਦੀਪ ਪਾਤਸ਼ਾਹ ਨੇ ਪਰ ਜਿਵੇਂ ਪ੍ਰਬੰਧਕਾਂ ਨੇ ਫੁਰਦਾਂ ਬਣਾਇਆ ਉਹੀ ਵਰਤ ਜਾਣਗੇ ਜਿਆਨੀ ਰਮਿੰਦਰ ਸਿੰਘ ਜੀ ਆਓ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਰਤیاں ਬਰਤੀਆਂ ਜੋੜੀਏ ਗੁਰੂ ਅਰਜਨ ਦੇਵ ਸਾਹਿਬ ਦੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੈਸਾਖ ਧੀਰਨ ਕਿਉ ਵਾਢਿਆ ਜਿੰਨਾ ਪ੍ਰੇਮ ਵਿਸ਼ੋਹ ਵੈਸਾਖ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦਿਆਂ ਪਰਮਉਦੇ ਧੀਰਨ ਕਹਿੰਦੇ ਐ ਧੀਰਨ ਵਾਟੀ ਗਿਆ ਕਹਿੰਦੇ ਹੈ ਵੀ ਇchnਾ ਨੂੰ ਬਾੜ ਪਈ ਹੋਵੇ ਵਿਛੋੜਾ ਪਿਆ ਦੁਨੀਆ ਵਿੱਚ ਜਿੰਨੇ ਦੁੱਖ ਦੇਨਾ ਵਿੱਚੋਂ ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ ਦੁੱਖ ਵਿਛੋੜੇ ਦਾ ਦੁੱਖ ਇਤਨਾ ਭਿਆਨਕ ਹੁੰਦਾ ਵੀ ਉਹਨੂੰ ਬਰਦਾਸ਼ਤ ਕਰਨਾ ਉਤਨਾ ਤੇ ਪਾਤਸ਼ਾਹ ਕਹਿੰਦੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਉਸ ਨਿਰੰਕਾਰ પારਪਰਮ ਪਰਮੇਸ਼ਰ ਤੋਂ ਵਿਛੋੜਾ ਪਿਆ ਉਹ ਤੀਰਜ ਕਿਵੇਂ ਰੱਖਣ ਉਹਨਾਂ ਨੂੰ ਤੀਰਜ ਕਿਵੇਂ ਬਣੇ ਉਹ ਕਹਿੰਦੇ ਕਿਵੇਂ ਤੀਰਜ ਰੱਖਾਂ ਉਹ ਤੀਰਜ ਨਹੀਂ ਰੱਖ ਸਕਦੇ ਜਿਨ੍ਹਾਂ ਦਾ ਉਸ ਭਾਇ ਗੁਰੂ ਪਰਮੇਸ਼ਰ ਦੇ ਪ੍ਰੇਮ 'ਚ ਵਿਛੋੜਾ ਪਿਆ ਜਿਨ੍ਹਾਂ ਪ੍ਰੇਮ ਵਿਛੋਹ ਉਸ ਮਾਲਕ ਤੋਂ ਵਿਛੜੇ ਹੋਏ ਨੇ ਉਹ ਕਿਵੇਂ ਧੀਰਜ ਰੱਖਣਾ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਲਿਖਦੇ ਉਹ ਕਹਿੰਦੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਕਰ ਆਰਾਮ ਨਹੀਂ ਬੈੰਦੇ ਨਿਉ ਵਾਲੇ ਲੈਣਾ ਦੀ ਨਿੰਦਰ ਹੁੰਦੇ ਵਗਦਾ ਵੇਖਿਆ ਕਹਿੰਦੇ ਨਿਰਾਪ੍ਰਤੀ ਬੈੰਦਾ ਕਿਉਂ ਭਲਾ ਬਈਦਾ ਉਹਨੂੰ ਆਪਣੇ ਮੂਲ ਨਾਲ ਮਿਲਣ ਦੀ ਇੱਛਾ ਹੈ ਦੇ ਹਿਰਦੇ 'ਚ ਦੀ ਖਿੱਚ ਪਈ ਹੋਈ ਆ ਉਹ ਵੀ ਆਰਾਮ ਕਰਕੇ ਨਹੀਂ ਬੈਂਦੇ ਉਹਨਾਂ ਨੂੰ ਅੰਮ੍ਰਿਤ ਵੇਲੇ ਮੰਜਾ ਚੰਗਾ ਗੁਰੂ ਕੀ ਬਾਣੀ ਹੈ ਉਹ ਕਹਿੰਦੇ ਆਰਾਮ ਕਰ ਲਈਏ ਉਹ ਕਹਿੰਦੇ ਆਰਾਮ ਤਾਂ ਗੁਰਬਾਣੀ ਪੜ੍ਹ ਕੇ ਆਉਂਦਾ ਹੈ ਐਨ ਮਨ ਟਿਕ ਜਾਂਦਾ ਮਨ ਨੂੰ ਸੁੱਖ ਮਿਲਦਾ ਇਹਦੇ ਵਰਗਾ ਆਰਾਮ ਕਿਹੜਾ ਹੋ ਸਕਦਾ ਭਗਤ जी ਨੇ ਪੁੱਛਿਆ ਮਹਾਰਾਜ ਅਜਨਾਂ ਦੇ ਨੇਤਰਾ ਚ ਨੀਂਦ ਹੁੰਦੀ ਹੈ ਇਹਨਾਂ ਤੇ ਕਿਰਪਾ ਵਰਤਦੇ ਹੋ ਕਹਿੰਦੇ ਹਾਂ ਜਿਨ੍ਹਾਂ ਨੈਣ ਨਿੰਦਰਾ ਵਾਲੇ ਜਿਹੜੇ ਨੀਂਦ ਨੂੰ ਤਿਆਗ ਕੇ ਰੱਬ ਰੱਬ ਕਰਦੇ ਆ ਨਾ ਤੇ ਨੇਤਰਾ ਚ ਨੀਂਦ ਹੋਵੇਗੀ ਫਿਰ ਵੀ ਤਿਆਰ ਪਰ ਤਿਆਰ ਹੋ ਕੇ ਉਹ ਆਉ ਦਾ ਮਦਰਬ ਹੁੰਦਾ ਆਵਾਜ਼ ਮਾਰ ਕੇ ਸੱਦਾ ਮਾਰ ਕੇ ਵੀ ਆ ਜਾ ਬਈ ਇਹ ਨਹੀਂ ਕਿ ਨੀਂਦ ਪੂਰੀ ਕਰਨ ਵਾਸਤੇ ਕਹਾ ਸੁਣਨ ਲੱਗ ਜਾਓ ਕੀਰਤਨ ਸੁਣਨ ਲੱਗ ਜਾਓ ਤੇ ਬੈਠੇ ਨੀਂਦ ਵਿੱਚ ਇੱਕ ਸੱਜਣ ਬੈਠਾ ਵਪਾਰੀ ਸੀ ਉਹ ਵਪਾਰੀ ਕੱਪੜੇ ਨੀਂਦ ਬਸ ਹੋ ਗਿਆ ਕੱਲੀ ਨੀਂਦ ਨਹੀਂ ਆਈ ਨੀਂਦ ਦੇ ਸੁਪਨਾ ਵੀ ਚੱਲ ਪਿਆ ਇੱਕ ਤੇ ਕੱਲੀ ਨੀਂਦ ਆਵੇ ਤੇ ਫਿਰ ਨੀਂਦ ਜਗੇ ਸੁਪਨਾ ਸੁਪਨੇ ਚ ਕੀ ਵੇਖਦਾ ਦੁਕਾਨ ਤੇ ਕੱਪੜਾ ਲੈਣ ਕਹਿੰਦਾ ਕੀ ਭਾਅ ਲਾਇਆ ਕਹਿੰਦਾ 5 ਰੁਪਏ ਮੀਟਰ ਉਹ ਆਖੇ 4.5 ਕਹਿੰਦਾ ਨਹੀਂ ਉਹ ਜਾਣ ਲੱਗਾ ਤੇ ਆਵਾਜ਼ ਮਾਰ ਕਹਿੰਦਾ ਆ ਜਾ ਆ ਜਾ 4.5 ਨੂੰ ਲੈ ਜਾ 4:30 ਨੂੰ ਹੀ ਲੈ ਜਾਂ ਨੀਤ ਵਿੱਚ ਆਇਆ ਸੁਪਨੇ ਦੇ ਵਿੱਚ ਕੱਪੜਾ ਪਾੜੀ ਜਾਂਦਾ ਤੇ ਕੱਪੜਾ में ਜੇ ਅੱਗੇ ਜਿਹੜਾ ਸੱਜਣ ਬੈਠਾ ਸੀ ਉਹਨੇ ਕੋਈ ਮੇਰੇ ਵਾਂਗੂ ਲੰਮਾ ਕੁੜਤਾ ਪਾਇਆ ਉਹਦਾ ਕੱਪੜਾ ਫੜਿਆ ਉਹ ਹੀ ਫੜ ਕੇ ਪਾੜ ਦਿੱਤਾ ਆ ਜਾ 4:30 ਵੇ ਇਹਦਾ ਕਹਿ ਕਰ ਉਹ ਆ ਜਾ 4:30 ਵੇ ਅੱਗੇ ਵਾਲੇ ਭਗਤ ਉਹਨੇ ਆਵਾਜ਼ मारी ਉਹ कहना, ਤੂੰ ਮੇਰਾ ਕੁੜਤਾ ਕਹਿੰਦਾ ਗਾਹ ਘਟੁਰ ਚੱਲਿਆ ਸੀ ਜਾਣ ਥੋੜੀ ਤੇਣਾ ਫਿਰ ਕਹਤੇ ਆਖ ਖੁੱਲੀ ਪਤਾ ਲੱਗਾ ਵੀ ਇਹ ਤਾਂ ਸੁਪਨਾ ਸੀ ਬਹੁਤੇ ਕਥਾ ਦੇ ਵਿੱਚ ਜਾਂ ਕੀਰਤਨ ਵਿੱਚ ਆ ਕੇ ਨੀਂਦ ਵੀ ਪੂਰੀ ਕਰਨ ਲੱਗ ਪੈਂਦੇ ਨੇ ਇੱਕ ਸੱਜਣ ਸ਼ਾਹੂਕਾਰ ਜੰਗਾ ਇਹੋ ਉਹਨੇ ਕਿਹਾ ਵੀ ਪਤੀ ਦੇਵ ਜੀ ਪਰਮੇਸ਼ਰ ਨੇ ਨਾ ਕੁਝ ਦਿੱਤਾ ਕਦੇ ਜਾ ਕੇ ਧਰਮ ਸਥਾਨ ਤੇ ਕਹਾ ਕੀਰਤਨੀ ਸੁਣ ਲਿਆ ਕਰੋ ਪੰਡਿਤ ਜੀ ਕਹਾ ਕਰਦੇ ਆ ਰੋਜ਼ ਕਿਤੇ ਕਹਿਆ ਰੋਜ਼ ਰੋਜ਼ ਕਹਿਣਾ ਉਹਨੇ ਇੱਕ ਦਿਨ ਮੰਨ ਲਈ ਚਲਾ ਗਿਆ ਸਖਸ਼ਮੰਦਾ ਜੀ ਜਦੋਂ ਉੱਥੇ ਗਿਆ ਤੇ ਪੰਡਿਤ ਜੀ ਨੇ ਵੇਖਿਆ ਵੀ ਚੰਗਾ ਸ਼ਰੂਕਾਰ ਆਇਆ ਤੇ ਉਹਨੇ ਆ ਕੇ ਆਖਿਆ ਜੀ ਆਓ ਜੀ ਬੈਠੋ ਜੀ ਜਦੋਂ ਜਾਣ ਲੱਗਾ ਕਹਿੰਦਾ ਜਾਓ ਜੀ ਬਸ ਇਹ ਤਿੰਨ ਗੱਲਾਂ ਹੀ ਉਹਨੇ ਸੁਣੀਆਂ ਬਾਕੀ ਸਾਰੀ ਕਹਾਣੀ ਦੇ ਵਿੱਚ ਸੁੱਤਾ ਹੀ ਰਿਹਾ ਘਰ ਚ ਲਾਗੇ ਘਰਵਾਲੀ ਨਾਲ ਜਾ ਕੇ ਗੱਲ ਕੀਤੀ ਉਹਨੇ ਆਖਿਆ ਕਹਿੰਦੀ ਕਹਾਣੀ ਚ ਕੀ ਸੁਣਿਆ ਕਹਿੰਦਾ ਉਹਨਾ ਆਖਿਆ ਸੀ ਆਓ ਜੀ ਬੈਠੋ ਜੀ ਜਾਓ ਜੀ ਘਰਵਾਲੀ ਕਹਿੰਦੀ ਇਹ ਕਿੰਦਾ ਦੀ ਕਹਾਣੀ ਕਹਿੰਦੀ ਚੱਲ ਤੂੰ ਇਹਦਾ ਜਪਣਾ ਜਾਪ ਜਪਣਾ ਸ਼ੁਰੂ ਕਰ ਦੇ ਇਹਦੇ ਜਾਪ ਜਪਣਾ ਸ਼ੁਰੂ ਕਰ ਉਹਦੇ ਹੁਣ ਜਪਣਾ ਸ਼ੁਰੂ ਕਰ ਦਿੱਤਾ ਆਓ ਜੀ ਬੈਠੋ ਜੀ ਜਾਓ ਜੀ ਰੋਜ਼ ਇਹ ਜਪਣਾ ਰਾਤ ਨੂੰ ਕਿਤੇ 12:00 ਵਜੇ ਤੇ ਉਹ ਜਾਗ ਖੁੱਲੀ ਤੇ 12:00 ਵਜੇ ਨਾਲ ਕਹੀ ਜਾਵੇ ਆਓ ਜੀ ਬੈਠੋ ਜੀ ਜਾਓ ਜੀ ਇੱਕ ਚੋਰ ਕਿਤੇ ਚੋਰੀ ਕਰਨ ਆ ਗਿਆ ਕਾ ਉਹ ਅਜੇ ਥੋੜਾ ਜਿਹਾ ਹੋਰ ਅੱਗੇ ਵਧਿਆ ਉਹ ਵਾਪਸ ਜਾਣ ਲੱਗਾ ਤੇ ਇਹ ਕਹਿਣ ਲੱਗਾ ਬੈਠੋ ਜੀ ਕਹਿੰਦਾ ਲੱਗਦਾ ਇਹਨੇ ਪਛਾਣ ਵੀ ਲਿਆਵੇਂ ਉਹ ਫਿਰ ਭੱਜਣ ਲੱਗਾ ਜਾਣ ਲੱਗਾ ਤੇ ਕਹਿੰਦਾ ਫਿਰ ਜਾਓ ਜੀ ਉਹ ਕਹਿੰਦਾ ਜਿਹੜਾ ਕਹਿੰਦਾ ਜਾਓ ਜੀ ਵੀ ਇਹਨੇ ਪਛਾਣ ਲਿਆ ਹੋਣਾ ਪੂਰਾ ਇਹਨੂੰ ਪੜਤਾਲ ਹੋ ਗਈ ਉਹੜੀਆਂ ਵੀ ਮੈਂ ਹਾਂ ਕੌਣ ਉਹ ਆ ਕੇ ਚਰਨਾਂ ਤੇ ਟੈਪਿਆ ਕਹਿੰਦਾ ਸੇਠ ਜੀ ਬਖਸ਼ ਲਿਓ ਕਹਿੰਦਾ ਤੂੰ ਕੌਣ ਕਹਦਾ ਮਹਾਰਾਜ ਜਿਹਨੂੰ ਤੁਸੀਂ ਕਿਹਾ ਸੀ ਆਓ ਜੀ ਬੈਠੋ ਜੀ ਜਾਓ ਜੀ ਮੈਂ ਉਹ ਹੀ ਆ ਉਹ ਕਹਦਾ ਇਹਦਾ ਵਾ ਉੱਥੇ ਉਹ ਚੋਰ ਨਮਸਕਾਰ ਕਰਕੇ ਚਲਾ ਗਿਆ ਜਿੱਥੇ ਹਰੀ ਜਸ ਹੋ ਰਿਹਾ ਸੀ ਉੱਥੇ ਥੋੜੀਆਂ ਜੀਆਂ ਕੱਚੀਆਂ ਗੱਲਾਂ ਸੁਣੀਆਂ ਇਹ ਕੱਚੀਆਂ ਹੀ ਸੀ ਨਾ ਆਓ ਜੀ ਉਥੋਂ ਕੱਚੀ ਗੱਲ ਸੁਣੀ ਤੇ ਜਿਹੜਾ ਨਕਲੀ ਚੋਰ ਨਕਲੀ ਧਨ ਚੋਰੀ ਕਰਨ ਆਇਆ ਸੀ ਉਹ ਕਾਬੂ ਆ ਗਿਆ ਉਹ ਚਰਨਾ ਚਾਹ ਕੇ ਟੈਪਿਆ ਜੇ ਕਿਸੇ ਉਸੇ ਸੰਗਤ ਦੇ ਵਿੱਚੋਂ ਪਰਮੇਸ਼ਰ ਦੀ ਕਥਾ ਤੇ ਕੀਰਤਨ ਦੇ ਅੰਮ੍ਰਿਤ ਗੋਲ ਸੁਣ ਕੇ ਆ ਕੇ ਕਮੌੜਾ ਤੇ ਕਾਮ ਕਰੋ ਦਾਜਕ ਵਿਕਾਰ ਵੀ ਸ਼ਰਨ ਚਾਹ ਕੇ ਘਰੇ ਆਰਸਾ ਜਿਨ੍ਹੋਂ ਵਾਲੇ ਨੈਣਾਂ ਦੀ ਨੀਂਦਰ ਕੋਈ ਦਿਨੇ ਰਾਤ ਤੇ ਵੇਂਦੇ ਜਿਨ੍ਹਾਂ ਅੰਦਰ ਮਿਲਨ ਦੀ ਖੇਚ ਦੇ ਚਰਨਾਂ ਚ ਆਉਂਦੇ ਕਿਵੇਂ ਤੀਰ ਰੱਖਣ ਉਹ ਆਪਣੇ ਹਿਰਦੇ ਜਿਹੜੀਆਂ ਵਿਛੜੀਆਂ ਹੋਈਆਂ ਉਸ ਵਾਹਿਗੁਰੂ ਪਰਮ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਜਿਨ੍ਹਾਂ ਨੂੰ ਵਿਛੋੜਾ ਪਿਆ ਹੋਇਆ ਉਹ ਤੀਰ ਨਹੀਂ ਰਖਦੇ ਹਰੀ ਸੱਜਣ ਪੁਰਖ ਨੂੰ ਜਿਹੜਾ ਹਰੀ ਸਾਰਿਆਂ ਦਾ ਸੱਜਣ ਪਰਮੇਸ਼ਰ ਸਾਰਿਆਂ ਦਾ ਹੀ ਸੱਜਣਾ ਉਹ ਸਾਰਿਆਂ ਦਾ ਸੱਜਣਾ ਉਹਦਾ ਕਿਸੇ ਨਾਲ ਬੈਰ ਨਹੀਂ ਬੈਰ ਤਾਂ ਬੰਦੇ ਦੇ ਆਪਣੇ ਕਰਮ ਨੇ ਇਹਦੇ ਨਾਲ ਕਰਦੇ ਪਰਮੇਸ਼ਰ ਨਹੀਂ ਜਾ ਬੈਰੀ ਲੱਗੀ ਮਾਇਆ ਤੋਹ ਮਾਇਆ ਦਾ ਤੋਖਾ ਇਹਨੂੰ ਲੱਗਾ ਤੋਹ ਨਾ ਉਹ ਮਰਨ ਨਾ ਠਾਕੇ ਜਾਹੇ ਜਿਨ ਕੈ ਰਾਮ ਵਸੈ ਜਿਨ੍ਹਾਂ ਦੇ ਹਿਰਦੇ ਚ ਰੱਬ ਵਸਦਾ ਨਾ ਠੱਗੇ ਜਾਂਦੇ ਐ ਤਾਂ ਕੋ ਤੋਖਾ ਕਹਾ ਬਿਆਪ ਜਾਂ ਕੋ ਹਰੀ ਉਹਨਾਂ ਨੂੰ ਫਿਰ ਧੋਖਾ ਨਹੀਂ ਵਿਆਪਦਾ ਜਿਹੜੇ ਹਰੀ ਨੂੰ ਵਿਸਾਰ ਦਿੰਦੇ ਆ ਪਰਮੇਸ਼ਰ ਨੂੰ ਵਿਸਾਰ ਦਿੰਦੇ ਆ ਉਹਨਾਂ ਨੂੰ ਮਾਇਆ ਧੋਖਾ ਦੇ ਕੇ ਵਿਆਪਦੀ ਹੈ ਉੱਤਰ ਕਲਤਰ ਨਾ ਸੰਗਤ ਨਾ ਹਰਿ ਅਬਨਾਸੀ ਰਿਸ਼ਤੇਦਾਰ ਸੰਬੰਧੀ ਜੋੜਿਆ ਹੋਇਆ ਤਨ ਮਹਾਰਾਜ ਜੀ ਕਹਿੰਦੇ ਨਾਲ ਨਹੀਂ ਜੇ ਜਾਣਾ ਦੇ ਨਾਲ ਜਿਹੇ ਲੱਭਣ ਇੱਕ ਧਨ ਕਹਿ ਲਿਏ ਦੂਜੇ ਸੰਬੰਧੀ ਕਹਿ ਲਿਏ ਦੋ ਸਾਥੀ ਹੋਏ ਤੀਜੇ ਕਰਮ ਜਦੋਂ ਤਨ ਛੁੱਟਿਆ ਤੇ ਤਨ ਪਹਿਲਾ ਸਭ ਤੋਂ ਪਹਿਲਾ ਤਨ ਛੱਡ ਕੇ ਜਾਂਦਾ ਰਿਸ਼ਤੇਦਾਰ ਸੰਬੰਧੀ ਥੋੜਾ ਜਿਹਾ ਹੌਸਲਾ ਜੇ ਕਰ ਦੇ ਅਭੀ ਘਰ ਥੋੜੀ ਰੱਖਣਾ ਹੁਣ ਉਹ ਸ਼ਮਸ਼ਾਨ ਭੂਮੀ ਤੱਕ ਥੋੜਾ ਜਾ ਅੱਗੇ ਤੱਕ ਜਾਂਦੇ ਉਥੋਂ ਕਾ ਦਾ ਕਿਣਕਾ ਤੋੜ ਕੇ ਕਹਿੰਦੇ ਚੰਗਾ ਵੀ ਤੇਰਾ ਆਪਣਾ ਰਾਹ ਤੇ ਸਾਡਾ ਆਪਣਾ ਪੁਨਾ ਦਾ ਉੱਤੇ ਜੇ ਉਹ ਅੱਗੇ ਜਿਹੜੇ ਸਾਥੀ ਨਾਲ ਚੱਲੇ ਨੇ ਉਹਨੇ ਕਰਮ ਜਿਹੜੇ ਉਥੋਂ ਵੀ ਅੱਗੇ ਚੱਲਦੇ ਗਰੀਬਨ ਬਾਗ ਸਾਹਿਬ ਸੱਚੇ ਬਿਖਾਵੇ ਕਰਕੇ ਕੀ ਕੋ ਦੇ ਨਿਭਣੇ ਜਿਹੜਾ ਪਰਮੇਸ਼ਰ ਦਾ ਭਜਨ ਕੀਤਾ ਹੋਵੇਗਾ ਨਿਰਛਲ ਨਾਲ ਜਿੜਣਾ ਹਰ ਅਬਨਾਸੀ ਉਹ ਅਬਨਾਸੀ ਹੈ ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ ਉਹ ਸਦਾ ਰਹਿੰਦਾ ਇੱਥੇ ਵੀ ਨਾਲ ਹੈ ਇਹ ਸਰੀਰ ਸਥੂਰ ਛੁੱਟੇਗਾ ਫਿਰ ਵੀ ਜਦੋਂ ਇਹ ਪੰਕਤੀ ਪੜ੍ਹਦੇ ਆ ਨਾ ਦੁਕਾਲੰ ਪ੍ਰਨਾਸੀ ਦਇਆਲਨ ਸਰੂਪ ਸਾਦਾ ਅੰਗ ਸੰਗੇ ਅਭੰਗੰਕ ਬੋਧੇ ਤੇ ਪੰਗਤੀ ਕੇਵਲ ਇੱਥੇ ਤੱਕ ਹੀ ਅੰਗ ਵਾਲੀ ਨਹੀਂ ਮਹਾਰਾਜ ਜੀ ਦੀ ਇਹ ਪਾਵਨ ਪੰਗਤੀ ਪਰਲੋਕ ਵਿੱਚ ਵੀ ਸਾਡੇ ਨਾਲ ਹੈ ਅੰਗ ਸੰਗ ਇਹ ਸਮਝਣਾ ਵੀ ਪਰਲੋਕ ਵਿੱਚ ਵੀ ਅੰਗ ਲੋਕ ਪਰਲੋਕ ਦੁਆ ਜਹਾਨਾ ਵਿੱਚ ਜਿਹੜਾ ਨਾਲ ਲਿਪੇ ਉਹ ਅਬਨਾਸੀ ਅਕਾਲ ਪੁਰਖ ਵਾਹਿਗੁਰੂ ਪਰਮ ਪਰਮੇਸ਼ਵਰ ਹੈ ਆ ਤੰਦਿਆਂ ਤੇ ਮੋਹ ਵਿੱਚ ਲੱਗੀ ਹੋਈ ਪ੍ਰਕਿਰਤੀ ਜੀਤ ਪਰਤ ਪਰਤ ਕੇ ਖوار ਹੋ ਰਏ ਨੇ ਤੇ ਮਰ ਰਏ ਪਰਤ ਪਰਤ ਦਾ ਮਤਲਬ ਹੁੰਦਾ ਵੀ ਖਾਪ ਖਾਪ ਕੇ ਪਰਚਨ ਦਾ ਮਤਲਬ ਮਰ ਗਈ ਹੈ ਬਹੁਤ ਲੋਕਾਈ ਝੂਠਿਆਂ ਤੰਦਿਆਂ ਵਿੱਚ ਮੋਹ ਪਾ ਕੇ ਜੋ ਕੁਝ ਵੀ ਹੈ ਨਾ परदेशर देक नाम ਤੋਂ ਬਿਨਾਂ ਕੇ ਸਾਰਾ ਕੁਝ ਖੋ ਲਿਆ ਜਾਣਾ ਮਹਾਂਪੁਰਸ਼ੇ ਦਾ ਦੱਸਦੇ ਉਹ ਕਹਿੰਦੇ ਜੇ ਨਾਮ ਨਹੀਂ ਨੱਜਪਿਆ ਕਈ ਕਹਿੰਦੇ ਨਾਮ ਜਪਣ ਦੀ ਕੀ ਲੋੜ ਹੈ ਕੰਮ ਚੰਗੇ ਕਰੋ ਲੰਗਰ ਲਾਓ ਪਿਆਉ ਲਾਓ ਦਰਖਤ ਲਾਓ ਲਾਣੇ ਚਾਹੀਦੇ ਪਰ ਨਾਲ ਭਜਨ ਜ਼ਰੂਰ ਕਰਨਾ ਜੇ ਉਹ ਜਾਨਕ ਤੇ ਟੂਪੇ ਟੋਰਦੇ ਉਹ ਕਹਿੰਦਾ ਇਹ ਦਵਾਈ ਕਰਦਾ ਮੈਨੂੰ ਛਾਵੇਂ ਲੈ ਚੱਲੋ ਉਹ ਜੰਮ ਕਹਿੰਦੇ ਕੇ ਜਾਵਾਂਗੇ ਪਹਿਲਾਂ ਉਹ ਦੇ ਜਿਹੜੇ ਤੂੰ ਦਰਖਤ ਲਾਉਂਦਾ ਰਿਆਂ ਨਾ ਸੰਸਾਰ ਉਹ ਕਹਿੰਦਾ ਲੈ ਲਓ ਮੇਰੀ ਜਾਨ ਛੱਡੋ ਛਾਵੇਂ ਟੋਰ ਫਿਰ ਜਦੋਂ ਜਾਂਦਾ ਤੇ ਕਹਿੰਦੇ ਭੁੱਖ ਲੱਗਦੀ ਹੈ ਕਹਿੰਦਾ ਕੁਝ ਖਾਣ ਨੂੰ ਦੇ ਦਿਓ ਫਿਰ ਉਹ ਕਹਿੰਦੇ ਜਿਹੜੇ ਲੰਗਰ ਲਾਏ ਸੀ ਨਾ ਉਹ ਦਾ ਫਲ ਦੇ ਦੇ ਤੇ ਖਾਣ ਨੂੰ ਦੇ ਦੇ ਨੇ ਉਹ ਵੀ ਖੋਲੇ ਫਿਰ ਕਹਿੰਦਾ ਪਿਆਸ ਲੱਗੀ ਐ ਉਹ ਕਹਿੰਦਾ ਜਿਹੜਾ ਪਿਆਉ ਲੌਂਦਾ ਰਿਆਂ ਜਲ ਦਾ ਉਹ ਪਹਿਲਾਂ ਫਲ ਸਾਨੂੰ ਦੇ ਦੇ ਧਰਮ ਰਾਜੇ ਤੱਕ ਲਿਜਾਂਦੇ ਲਿਜਾਂਦੇ ਖਾਲੀ ਕਰ ਖਾਲੀ ਥਾਣੇ ਕਿਸੇ ਨੂੰ ਜਾਣਾ ਪੈ ਜੇ ਸੰਤਰੀ ਜਿਹੜਾ ਬਾਹਰ ਖੜਾ ਹੁੰਦਾ ਪਹਿਲਾ ਉਹ ਝਾੜ मुणशी दा मेरा दा, फिर अंदर बैठा ਮਨੁਸ਼ੀ ਕਹਿੰਦਾ ਮੇਰਾ ਹਿੱਸਾ ਫਿਰ ਅਗੇ ਥਾਣੇਦਾਰ ਫਿਰ ਉਹਦੇ ਤੋਂ ਉਤੇ ਕੋਟ ਤੱਕ ਜਾਂਦੇ ਜਾਂਦਾ ਵਕੀਲ ਨੂੰ ਦੇਂਦਿਆਂ ਦੇਂਦਿਆਂ ਅਖੀਰ ਨੂੰ ਸਭ ਕੁਝ ਖਾਲੀ ਇਦਾਂ ਹੀ ਆ ਜਮਾਂ ਦਾ ਪਹਿਰਾ ਜੇ ਪਰਮੇਸ਼ਰ ਦਾ ਕੀਤਾ ਹੋਵੇ ਭਜਨ ਤੇ ਫਿਰ ਖਾਲਸਾ ਜੀ ਜਮ ਨੇੜੇ ਪਰਮੇਸ਼ਰ ਦੇ ਭਜੰਦਾ ਪ੍ਰਤਾਪ ਐਸਾ ਫਿਰ ਉਹ ਨੇੜੇ ਨਹੀਂ ਫਰਕ ਦੇ ਫਿਰ ਇਹ ਕੀਤੇ ਕਰਮ ਵੀ ਨਾਲ ਨਾਲ ਸਾਫ ਦਿੰਦੇ ਆ ਵੀ ਭਲੇ ਹੁੰਦੇ ਆ ਸਫਲੇ ਹੁੰਦੇ ਤੇ ਨਹੀਂ ਤਾਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਪ੍ਰੇਰਕ ਹੈ ਦਈਓ ਜਿਹੜਾ ਸਾਰਿਆਂ ਨੂੰ ਪ੍ਰੇਰਦਾ ਹੈ ਸਾਰਿਆਂ ਨੂੰ ਪ੍ਰੇਰਨ ਵਾਲਾ ਵਾਹਿਗੁਰੂ ਪਰਮੇਸ਼ਰ ਉਹਨੂੰ ਵਿਸਾਰ ਨਾ ਕੋਏ ਸਜਣਾ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਹੀਂ ਜੇ ਤੇਰਾ ਇੱਕ ਅਕਾਲ ਪੁਰਖ ਹੈ ਤੇਰਾ ਉਹਦੇ ਬਿਨਾਂ ਹੋਰ ਕੋਈ ਨਹੀਂ ਜੈਨੋ ਸਿੰਘ ਮਹਾਰਾਜ ਚਲਗੀ ਤਰ ਪਾਤਸ਼ਾਹ ਦੇ ਸਰਮ ਖਲੋਂਦੇ हेलो केतै केदेसा सा साडा तोअडे बिना कोई नहीं जिस ही कोई कोए मंज निमाणी एक तु जिस ही कोई कोए जन गुरु अंगद साहिब दी गल करिए ना वैसे दा दस पाथ छै एको ही रूप ने भेद समझण वाला जेड़ा भेद समझो सिख दई ਜਿਹੜਾ ਦਸਾਂ ਗੁਰਾਂ ਵਿੱਚ ਭੇਗ ਸਮਝੇ ਨਾ ਉਹ ਸਿੱਖ ਨਹੀਂ ਪਰ ਗੁਰੂ ਅੰਗਦ ਸਾਹਿਬ ਜੀ ਦੇ ਕਾਲਣਾ ਵੇਖ ਕੇ ਨਾ ਮਨ 'ਚ ਬੜੋ ਬਦੀ ਏ ਖਿਆਲ ਆਉਂਦਾ ਕਰੋੜਾਂ ਜੀਆਂ ਨੂੰ ਮਿਲੇ ਤੇ ਕਰੋੜਾਂ ਵਿੱਚੋਂ ਇੱਕ ਭਾਈ ਲੈਣਾ ਹੈ ਜਿਹੜਾ ਗੁਰੂ ਨਾਨਕ ਦੀ ਕਸਵੱਟੀ ਦੇ ਉੱਤੇ ਖਰਾ ਉਤਰਦਾ ਤੇ ਉਹਦੇ ਅੱਗੇ ਆਪਣਾ ਸਿਰ ਝੁਕਾਉਂਦੇ ਆ ਗੁਰਵੰਦਰ ਸਾਹਿਬ ਜੀ ਬਾਡੇ ਹਨ ਮਹਾਨ ਹੈ ਤੇ ਆਪਣੇ ਗੁਰੂ ਬਾਬੇ ਪ੍ਰਤੀ ਨਿਸ਼ਚਾ ਪ੍ਰਗਟ ਕਰਦੇ ਆ ਕਹਿੰਦੇ ਨੇ ਗੁਰਨਾਨਕ ਸਾਹਿਬ ਦੇ ਸਾਹਮਣੇ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਿਸੇ ਦਾ ਕੋਈ ਆਸਰਾ ਕਿਸੇ ਦਾ ਕੋਈ ਮੈ ਨਿਮਾਣੀ ਦੇ ਆਸਰੇ ਹੈ ਗੁਰਨਾਨਕ ਸਾਹਿਬ ਜੀ ਜਾਂ ਤੂੰ ਤਾਂ ਮੈਂ ਮਾਣ ਕੀਤਾ ਹੈ ਤੁਜ ਕੇ ਹੇ ਮੇਰਾ ਮਾਣੋ ਮਹਾਰਾਜ ਜੀ ਸਾਡਾ ਤੁਹਾਡੇ ਬਿਨਾ ਕੋਈ ਨਹੀਂ ਪ੍ਰੀਤਮ ਚਰਨੀ ਜੋ ਲੱਗੇ ਤਨ ਕੀ ਜਿਹੜੇ ਉਸ ਪਿਆਰੇ ਪ੍ਰੀਤਮ ਦੇ ਚਰਨੀ ਲੱਗੇ ਹਨ ਜਿਹੜੇ ਵੈਗੁਰੂ ਦੇ ਚਰਨਾਂ ਨਾਲ ਜੁੜੇ ਨੇ ਉਹਨਾਂ ਦੀ ਨਿਰਮਲ ਸੋਭਾ ਹੁੰਦੀ ਸੰਸਾਰ ਬਰੋਬਦੀ ਉਹਨਾਂ ਦੀ ਵਡਿਆਈ ਹੁੰਦੀ ਹੈ ਸੰਸਾਰ ਸੋਇ ਦਾ ਇੱਥੇ ਅਰਥ ਕਰਾਂਗੇ ਸੋਭਾ ਜਿਹੜੇ ਵਾਹਿਗੁਰੂ ਦੇ ਚਰਣੀ ਲੱਗੇ ਐ ਜਿਹੜੇ ਪਰਮੇਸ਼ਰ ਦੇ ਚਰਣੀ ਲੱਗੇ ਐ ਉਹਨਾਂ ਦੀ ਨਿਰਮਲ ਸੋਭਾ ਸੰਸਾਰ ਦੇ ਵਿੱਚ ਉਜਾਗਰ ਹੁੰਦੀ ਹੈ ਅਨੰਤ ਕੀ ਬ੍ਰਭ ਦੇ ਨਤੀ ਪ੍ਰਭ ਮਿਲਵੋ ਪ੍ਰਾਪਤ ਹੋਏ ਧੰਨ ਗੁਰੂ ਅਰਜਨ ਦੇਵ ਸਾਹਿਬ हे प्रभु जी आप कृपा करके बड़ो सानू प्राप्त हो। ਤੁਹਾਡੇ ਚਰਨਾ ਕੇ ਬੇਨਤੀ ਹੈ प्रभु जी ਮਿਲੋ ਸਾਨੂੰ પ્રાપ્ત ਹੋਵੋ ਅਸੀਂ ਤੁਹਾਡੇ ਤੋਂ ਜਨਮਾਂ ਜਨਮਾਂ ਤੋਂ ਵਿਛੜੇ ਹੋ ਰਹੇ ਹਾਂ। ਕਿਰਪਾ ਕਰੋ ਦਇਆ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਵੇੜ ਲਵੋ। ਵੈ ਸਾਖ ਸੁਹਾਵਾ ਤਾਂ ਲੱਗੈ। ਉਹਨਾਂ ਲਈ ਸੁਹਾਵਣਾ ਜੇ ਸਤਿપુરੁਸ਼ਾਂ ਦੀ ਸੰਗਤ ਮਿਲੇ ਸਤਿપુરੁਸ਼ਾਂ ਦਾ ਸੰਗ ਮਿਲੇ ਇਹ ਵਿਸਾਖ ਦਾ ਮਹੀਨਾ ਉਹਨਾਂ ਲਈ ਸੁਹਾਵਣਾ ਸੰਤ ਭੇਟਾ ਹਰ ਸੋਹ ਹਰੀ ਵਾਹਿਗੁਰੂ ਪਰਮੇਸ਼ਰ ਨਾਲ ਮਿਲੇ ਹੋਏ ਸੰਤ ਜਨ ਉਹ ਮਿਲ ਜਾਣ ਜਿਨ੍ਹਾਂ ਦੀ ਸੋਭਾ ਹਰੀ ਵਰਗੀ ਹੈ ਉਹ ਸੰਤ ਜਨ ਮਿਲ ਜਾਣ ਤਾਂ ਇਹ ਵਿਸਾਖ ਦਾ ਮਹੀਨਾ ਸਫਲਾ ਤੇ ਸੁਖਦਾ ਇਹ ਸਾਖ ਦੇ ਮਹੀਨੇ ਦੁਆਰਾ ਉਪਦੇਸ਼ ਹੈ ਜੋ ਸਤਿਗੁਰੂ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਦੇਵ ਸਾਹਿਬ ਹੈ ਸਾਨੂੰ ਬਖਸ਼ਿਆ ਗੁਰੂ ਚਰਨਾ ਚਰਦਾਸ ਕਰੀਏ ਮਹਾਰਾਜ ਜੀ ਦੇ ਮਹੀਨਾ ਸੁੱਖਾਂ ਦਾ ਬਤੀਤ ਹੋਵੇ ਤੁਹਾਡੀ ਬਾਣੀ ਪੜਦਿਆਂ ਸੰਗਤ ਕਰਦਿਆਂ ਤੁਹਾਡੇ ਪਿਆਰਿਆਂ ਦਾ ਮਹਾਰਾਜੀ ਜੀ ਸਮਾਪਤਿਤ ਹੋਵੇ ਬੇਨਤੀ ਗੁਰੂ ਸਾਹਿਬ ਦੇ ਚਰਨਾਂ 'ਚ ਕਰੀਏ। ਗੁਰਦੇਵ ਕਿਰਪਾ ਕਰਨ ਦਾ ਗਾਵਿਆ ਸੁਣਿਆ ਥਾਂੇ ਪਾਵੈ। ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਗੁਰੂ ਸਾਹਿਬ ਕਿਰਪਾ ਕਰਨ ਸਾਡਾ ਗਾਵਿਆ ਸੁਣਿਆ ਜਿੱਥੇ ਥਾਂੇ ਪਾਵੈ ਉੱਥੇ ਸਾਡਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਬਣਾਉਣ। ਤਾਰੀਆ ਸੰਗਤਾਂ ਦਾ ਧੰਨਵਾਦ ਕੋਟਾਮ ਕੋਟ ਸ਼ੁਕਰ ਸਭੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀਰਾਂ ਦਾ ਸੰਤ ਬਾਬਾ ਲਾਭ ਸਿੰਘ ਜੀ ਕੋ ਮਹਾਪੁਰਸ਼ਾਂ ਦਾ ਸੰਤ ਬਾਬਾ ਸੁੱਚਾ ਸਿੰਘ ਜੀ ਜੋ ਇਸ ਵੇਲੇ ਮਹਾਪੁਰਸ਼ਕਾਰ ਸੇਵਾ ਦੇ ਪ੍ਰਬੰਧਕ ਮੁੱਖ ਪ੍ਰਬੰਧਕ ਦੀ ਸੇਵਾ ਜਿਵਾ ਰਹੇ ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਨੇਰ ਚੌਂਕ ਵਾਲੇ ਵੀ ਨੇ ਵੀ ਧੰਨਵਾਦ ਸਹਿਬਜ਼ਾਦਾ ਬਾਬਾ ਜੁਰਾਵਰ ਸਿੰਘ ਪਾਪਾ ਫਤੇ ਸਿੰਘ ਸਾਹਿਬ ਜੀ ਦੀ ਸਾਰੇ ਯੋਗ ਉਪਰਾਲਾ ਕਰਦੇ ਆ ਰਾਜਾ ਸਿੰਘ ਜੀ ਬਿੱਟੂ ਵੀਰ ਜੀ ਹੋਣੀ ਭਾਈ ਗੁਰਪ੍ਰੀਤ ਸਿੰਘ ਹੋਣੀ ਸਾਰੇ ਗੁਰੂ ਸਾਹਿਬ ਦੇ ਪਿਆਰੇ ਹੈ ਬੜੇ ਪਿਆਰ ਨਾਲ ਸਾਰੀਆਂ ਸਭਾਵਾਂ ਨਾਲ ਮਿਲ ਕੇ ਮਾਣ ਕੋ ਅਸ਼ੀਰਵਾਦ ਦੇ ਨਾਲ ਲਗਾਉਂਦੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਗੁਰੂ ਚਰਨਾਂ 'ਚ ਬੇਨਤੀ ਕਰਦਾ ਮਹਾਰਾਜ ਸਾਰਿਆਂ ਸਾਡੇ ਸਾਰਿਆਂ ਦੀਆਂ ਹਾਜ਼ਰੀਆਂ ਸਾਧਗੁਰੂ ਜੀ ਆਪਨੇ ਚਰਨਾਂ 'ਚ ਕਾ ਲੈਣ ਲਾਗ ਤੇ ਦੀਵਾਨ ਰਹੇ ਗਾਉ ਤੇ ਸੁਜਾਨ ਰਹੇ ਝੂਲ ਤੇ ਨਿਸ਼ਾਨ ਰਹੇ ਪੰ ਮਹਾਰਾਜ ਕੇ ਅਜ ਨਾਲ ਭਾਈ ਅਰਜੋਬਨ ਸਿੰਘ ਜੀ ਨੇ ਪਹਿਲੀ ਵਾਰ ਦੀ ਸੇਵਾ ਕੀਤੀ ਥੋੜਾ ਜਿਹਾ ਡਰਿਆ ਹੋਇਆ ਸੀ ਇਹਦੀ ਹਾਜ਼ਰੀ ਵੀ ਆਪ ਜੀ ਨੇ ਸਾਰਿਆਂ ਨੇ ਕੇ ਸਮਾਪਤੀ ਕਰੀਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸੁਹਾਵਾ ਤਾਂ ਜਾ ਸੰਤ ਭੇਟੈ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਖੰਡੇ ਬਾਟੇ ਦੀ ਪਾਉਲ ਤਿਆਰ ਹੋ ਰਹੀ ਹੈ ਜਿਨ੍ਹਾਂ ਨੇ ਹਾਲੇ ਅੰਮ੍ਰਿਤ ਨਹੀਂ ਛਕਿਆ ਉਹ ਭਾਈ ਅੰਮ੍ਰਿਤਧਾਰੀ ਹੋ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਮਹਾਰਾਜ ਜੀ ਦੇ ਦਰਬਾਰ ਦੇ ਨਾਲ ਹੀ ਬਾਹਰਲੇ ਪਾਸੇ ਬਰਾਮਦਾ ਹੈ ਉੱਥੇ ਅਮਰ ਸੰਚਾਰ ਹੋ ਰਿਹਾ ਹੈ ਸਾਰੇ ਜਿਨ੍ਹਾਂ ਨੇ ਅੰਮ੍ਰਿਤ ਬਿਲਾਖੀ ਨੇ ਆ ਕੇ ਹਾਜ਼ਰੀਆਂ ਭਰੋ ਯਾਨੀ ਧੂਲਾ ਸਿੰਘ ਜੀ ਇਸੇ ਤਰ੍ਹਾਂ ਭਾਈ ਗੜਗਾ ਸਿੰਘ ਜੀ ਗੁਰੂ ਸਾਹਿਬ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਜਿਹੜੀਆਂ ਗੁਰਮਤਿ ਅਨਸਾਰੀ ਹੋਣ ਰਹਿਮਤ ਕਰਨ ਸਤਿਗੁਰੂ ਜੀ ਦਾਇਆ ਕਰਨ ਇਸੇ ਤਰ੍ਹਾਂ ਇਹ ਦੀਵਾਨ ਸਜਣਾ ਆਪ ਕੇ ਮਹਾਰਾਜ ਗਜਾਓ ਬਾਜ ਜੀ ਦਾ ਖਾਸ ਸਾਜ਼ ਜੀ ਕੀ ਪਰਦੇ ਗੱਜ ਕੇ ਜਕਾਰਾ ਗਜਾਵੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਟਿਆਂ ਬਾਜਾ ਵਾਲੇ ਸਭ ਬਹਾਦਰ ਦੇਖ ਦੇਖ ਕੇ ਤਨੀ ਸਤਿਗੁਰਾਂ ਦੇ ਮਨ ਨੂੰ ਭਾਉ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸਨ ਬਹੁਤ ਹੀ ਸਰਕਾਰ ਜੋਗ ਸਿੰਘ ਸਾਹਿਬ ਜੈਪ੍ਰਿੰਸ ਸਿੰਘ ਜੀ ਗ੍ਰੈਜਰੀ ਉਹਦੇ ਦੁਆਰਾ ਲੋਕਾਂ ਨੂੰ ਸਾਫਟੇ ਅਲਤੋ ਜਿਨ੍ਹਾਂ ਦਾ ਸਨਮਾਨ ਸੇਵਾਕ ਵਾਹਿਬ ਦੁਰਖ ਬਾਬਾ ਪ੍ਰੇਮ ਸਿੰਘ ਜੀ ਕੀਤਾ ਹੈ